ਰਦੇ ਯਾ ਚੁਆ ਚੁਆਜ ਰਾਜਾ ਬੰਦ ਲੰਡੀਆਂ ਦੇ ਵਿੱਚ ਹਥਿਆਰ ਰੱਖੇ ਨੇ ਅਸੀਂ ਯਾਰਾਂ ਨਾਲੋਂ ਪਿਆਰੇ ਮਿੱਲੋ ਯਾਰ ਰੱਖੇ ਨੇ ਤੇਰੇ ਮੇਰੇ ਪਿਆਰ ਲਈ ਜਿਹੜਾ ਖੜਦਾ ਰਹੂ ਤੈਨੂੰ ਮੈਨੂੰ ਵੇਖ ਜਿਹੜਾ ਜਿਹੜਾ ਸਰਦਾਰ ਹੂੰ ਜੱਟ ਕੱਲਾ ਕੱਲਾ ਸੀਨਾ ਚੱਲੀ ਅਗੋਂ ਸਰਦਾਰ ਹੂੰ ਜੱਟ ਕੱਲਾ ਕੱਲਾ ਸੀਨਾ ਚੱਲੀ ਮਿੱਲੋ ਕਰਦਾ ਵਿੱਚ ਡਰ ਨਾ ਤੂੰ ਸੋਣੀਏ ਜੱਟ ਬੜਾ ਕੰਬਾ ਬੱਲੇ ਬਨ ਲਾ ਤੂੰ ਸੋਣੀਏ ਨਦੀ ਵਿੱਚ ਤਰਦਾ ਰਹੂ ਨਾਲੇ ਪਿੰਡ ਦੀਆਂ ਨਜਰਾਂ 'ਚ ਚੜਦਾ ਰਹੂ ਜੱਟ ਕੱਲਾ ਕਰਦਾ ਰਹੂ ਕਹਿੰਦਾ ਰਵੀ ਲਿਖਦਾ ਇਹ ਸਾਡੀ ਬਿੰਦੋ ਦਿਲਾਂ ਵਾਲੀ ਢੀਡ ਤੇ ਸਿੱਧੂਆਂ ਦਾ ਮੁੰਡਾ ਬੇਟਾ ਨਾਲ ਆ ਗੱਲਾਂ ਜਿੰਨਾ ਚੱਲੀ ਮਿੱਲੋ ਕਰਦਾ ਰਹੂ ਰਾਜਾ